3500 ਰੁਪਏ ਰੱਖਿਆ ਉਹਨਾਂ ਨੇ ਆਪਣੇ ਲਾਉਣਾ ਨਾ ਕਿਸੇ ਨੇ ਰੁਪਏ ਵੱਧ ਨਹੀਂ ਦੇਣਾ ਜੇ ਕੋਈ ਵੱਧ ਦੇਊਗਾ ਉਹਨੂੰ 50000 ਜੁਰਮਾਨਾ ਕੀਤਾ ਜਾਊ ਜੇ ਆਪਣੇ ਜਿਹੜੀ ਨਹੀਂ ਲਾਉਣਾ ਨਾ ਕੋਈ ਉਹਨਾਂ ਦਾ ਹੱਤੇ ਹੀ है ਵੀ ਸਾਡੇ ਖੇਤਾਂ 'ਚ ਨਾ ਹੋਣ ਕਿਸੇ ਦੇ ਵੀ ਕਿਸੇ ਨਾ ਭਈ ਜਿਹੜਾ ਬਣਿਆ ਹੋਇਆ ਤੇ ਜਿਹੜਾ ਨਾ ਬਣਿਆ ਹੋਇਆ ਕਿਸੇ ਡਾਂਡੀ ਦਾ ਖੱਬਾ ਨਹੀਂ ਦੇਣਾ ਉਹਨਾਂ ਨੂੰ ਡਾਂਡੀ ਆਪਣੇ ਉਹ ਮੁਕਤ ਲੈ ਜਾਂਦੇ ਨਿਆਮ ਹੈ ਰੇਟ ਦੁਆਰਾ ਬੋਲੋ ਰੇਟ ਦੁਆਰਾ ਬੋਲੋ ਰੇਟ 3500 ਹੈ ਬਾਈ ਜੀ ਕਿਲੇ ਨਾਲ ਲੈ ਬਾਈ ਜੇ ਕੋਈ ਵੱਧ ਦੇਊਗਾ ਉਹਨੂੰ ਜੁਰਮਾਨਾ ਕੀਤਾ ਜਾਊ 50000 ਰੁਪਇਆ ਜਦ ਨੂੰ 50 ਕੀਤਾ ਜਾਊਗਾ ਦੱਸਣ ਵਾਲੇ ਨੂੰ 10000 ਨਿਆਮ ਰੱਖਾ ਜਾਊ ਜੇ